ਇੱਕ ਵਾਰ ਬੈਲਾਂ ਦੇ ਵੇਖੋ ਮੈਂ ਤੇ ਕੋਈ ਪ੍ਰੈਸ ਕਾਨਫਰੰਸ ਰੱਖੀ ਨਹੀਂ ਪਰ ਤੁਸੀਂ ਹੁਣ ਧੱਕਾ ਕਰਦੇ ਹੋ ਜੇ ਚਾਹ ਮੈਂ ਤੇ ਮੈਂ ਸੂਬੇ ਦੇ ਮੂਡ ਨੂੰ ਸਮਝਦਾ ਅੱਜ ਸਵੇਰੇ ਮੈਂ ਜਦੋਂ ਟ੍ਰਿਬਿਊਨ ਅਖਬਾਰ ਚੱਕਿਆ ਉਹ ਚ ਮਾਈਨਿੰਗ ਦੀ ਬਹੁਤ ਵੱਡੀ ਖਬਰ ਸੀ ਤੇ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬ ਮਾਡਲ ਦੀ ਗੱਲ ਕਰਾਂਗਾ ਔਰ ਤੁਹਾਨੂੰ ਪੁਰਾਣੀ ਜਿਹੜੀ ਮੇਰੀ ਤਮੰਨਾ ਸੀ ਉਹਦੇ ਨਾਲ ਅਵਗਤ ਕਰਾਂਗਾ ਕਿ ਕਿਸ ਤਰ੍ਹਾਂ ਇਥੋਂ ਨਿਜਾਤ ਮਿਲੇਗੀ ਜਦ ਤੱਕ ਇਹ ਠੇਕੇਦਾਰੀ ਸਿਸਟਮ ਹੈ ਔਰ ਪੰਜਾਬ ਦਾ ਜ਼ਮੀਰ ਠੇਕੇਦਾਰਾਂ ਨੂੰ ਵੇਚਿਆ ਤੇ ਠੇਕੇਦਾਰ ਫਰੰਟਮੈਨ ਬਣਾ ਕੇ ਵੱਡੇ ਲੋਕ ਪੈਸੇ ਖਾਣ ਨੂੰ ਫਿਰਦੇ ਆ इजी ਮਨੀ ਆਸਾਨ ਪੈਸੇ ਤਦ ਤੱਕ ਪੰਜਾਬ ਦਾ ਭਲਾ ਨਹੀਂ ਹੋਣਾ ਪੰਜਾਬ ਸਟੇਟ sand mining corporation ਇਹਦਾ ਇਲਾਜ ਹੈ disbendment of the ٹھੇਕੇਦਾਰੀ सिस्टम ٹھੇਕੇਦਾਰੀ ਸਿਸਟਮ ਜੜ ਤੋਂ ਪਟਣਾ ਪੈਣਾ ਹੈ ਤੇਲੰਗਾਨਾ ਨੇ ਜਦੋਂ ٹھੇਕੇਦਾਰੀ ਸਿਸਟਮ ਦੇ ਨਾਲ ਪਹਿਲੇ ਸਾਲ ਰੇਤ ਮਾਈਨਿੰਗ ਕੀਤੀ ਸੀ ਔਰ ਉਹਨਾਂ ਨੂੰ ਅਵਾਰਡ ਮਿਲਿਆ ਦੇ ਵਰ ਦੀ ਬੈਸਟ ਅਮੰਗਸ ਦਾ ਰੈਸਟ ਇਨ ਦੀ ਹੋਲ ਕੰਟਰੀ ٹھੇਕੇਦਾਰੀ ਸਿਸਟਮ ਦੇ ਨਾਲ ਉਹਨਾਂ ਨੇ ਤੇ ਅਗਲੇ 3 ਸਾਲਾਂ 2400 ਕਰੋੜ ਰੁਪਏ ਕਮਾਏ। ਇਹੀ ਸ਼ਰਾਬ ਦੇ ਠੇਕੇ ਕੇਜਰੀਵਾਲ ਚਲਾ चला ਹੈ। 75 25 ਇੱਥੇ ਚੱਲਦੇ ਰਹੇ ਆ। L1 ਦੇ ਲਾਇਸੈਂਸ ਕਿਹਦੇ ਕੋਲ ਰਿਕਾਰਡ ਕੱਢ ਲਓ। ਅੱਗੇ ਬੰਦਾ ਕੋਈ ਹੈ ਤੇ ਪਿੱਛੇ ਬੰਦਾ ਕੋਈ ਚਲਾਉਣ ਡਿਆ। ਰੇਤ ਉਦੋਂ ਪੰਜਾਬ ਦੇ ਲੋਕਾਂ ਦੇ ਲਈ ਸੁਵਿਧਾਜਨਕ ਹੋਏਗੀ। ਜਦੋਂ ਇਹ ਠੇਕੇਦਾਰੀ ਸਿਸਟਮ ਨੂੰ करके। ਕਰਕੇ ਇਹ ਸਟੇਟ ਦਾ ਰਿਸੋਰਸ ਹੈ ਗਵਰਨਰ ਦੀ ਉਹਦੇ ਵਿੱਚ ਲਿਖਿਆ ਇਟ ਇਜ਼ ਅ ਰਿਸੋਰਸ ਆਫ ਦੀ ਪੰਜਾਬ ਗਵਰਨਮੈਂਟ ਇਹ ਸਾਡਾ ਰਤਨ ਹੈ ਠੇਕੇਦਾਰੀ ਸਿਸਟਮ ਨੂੰ ਡਿਸਬੈਂਡ ਕਰਕੇ ਸਟੇਟ ਦੀ ਜਦੋਂ ਕਾਰਪੋਰੇਸ਼ਨ ਬਣੀ ਔਰ ਸਾਰਾ ਰੇਤਾ ਸਟੇਟ ਦੇ ਅੰਡਰ ਲਿਆ ਗਿਆ ਸਟਾਕਯਾਰਡ ਬਣਾਏ जड़े स्टॉक ਸਟਾਕヤर्ड तो ਆਨਲਾਈਨ ਰੇਤੇ ਦੀ ਬੁਕਿੰਗ ਦੇ ਉੱਤੇ ਛੱਡ ਕੇ ਆਉਣ ਵਾਲੇ ਆਡ ਰੰਗ ਦੇ देयर इज नथिंग कॉल्ड द ਸੈਂਡ ਮਾਈਨਿੰਗ ਮਾਫੀਆ ਇਟ ਇਜ਼ ਦੀ माफिया रेत चुकनी ਚੁੱਕਣੀ है ਐ ਟਿਪਰਾਂ ਚ ਪਾਉਣੀ ਪੈਂਦੀ ਐ ਸੜਕਾਂ ਭੰਨੀ ਤੁਰੀ ਜਾਂਦੇ ਆ ਨਾ ਰੇਟ ਨਾ ਡੇਟ ਨਾ ਵੇਟ ਹੈ ਜਿਹੜੇ ਟਰੱਕਾਂ ਦੇ ਕੋਲੋਂ ਪਰਚੀ ਉਹ ਪਰਚੀਆਂ ਪੁਰਾਣੀਆਂ ਰੱਖੀ ਫਿਰਦੇ ਆ ਜਿਹੜੇ ਪਠਾਨਕੋਟੋਂ ਆਉਂਦੇ ਆ ਉਹ ਪਠਾਨਕੋਟ ਆਲੇ ਟਰੱਕਾਂ ਦੇ ਗੁੰਡਾ ਟੈਕਸ ਲੈਂਦੇ ਆ ਉਹੀ ਮਾਈਨਿੰਗ ਮਾਫੀਆ ਜੇ ਉਹ 25000 ਨੂੰ ਲਿਆਉਂਦੇ ਆ ਟਰੱਕ 5000 ਉਹਨਾਂ ਤੋਂ ਗੁੰਡਾ ਟੈਕਸ ਲੈ ਕੇ 20000 ਫੇਰ ਬਚਤ ਹੁੰਦੀ ਹੈ ਉਹਨਾਂ ਨੂੰ ਪੰਜਾਬ ਮਾਡਲ ਇਹ ਰੇਤਾ ਲੈ ਕੇ ਆਊਗਾ ਔਰ ਪੰਜਾਬ ਦੀ ਧਰਤੀ ਤੇ ਐਂਟਰ ਕਰੂਗਾ ਐਂਟਰੀ ਪੁਆਇੰਟ ਦੇ ਉੱਤੇ ਜੀਐਸਟੀ ਦੇਵੇਗਾ ਇਹ ਜੀਐਸਟੀ ਦੇ ਪ੍ਰਿਵਿਊ ਤੋਂ ਬਾਹਰ ਹੈ ਲੇਕਿਨ ਅਸੀਂ ਜੀਐਸਟੀ ਲਾ ਕੇ ਸਟੇਟ ਨੂੰ ਮੀਰ ਕਰਾਂਗੇ ਘੱਟ ਤੋਂ ਘੱਟ ਨਹੀਂ ਸਾਲ ਦਾ 3-400 ਕਰੋੜ ਰੁਪਈਆ ਤੇ ਉੱਥੋਂ ਆਏਗਾ ਤੇ 2 ਤੋਂ 3000 ਕਰੋੜ ਰੁਪਈਆ ਰੇਤ ਦੀ ਪ੍ਰਾਈਸ ਫਿਕਸ ਕਰਕੇ ਆਏਗਾ ਕਦੇ ਦੇਖਿਆ ਰੇਤ ਦੀ ਪ੍ਰਾਈਸ ਫਿਕਸਡ ਪੰਜਾਹ ਜਿਹੜੇ ਪਿਛਲੇ 25 ਸਾਲ ਤੋਂ ਮਾਫੀਆ ਰਾਜ ਕਰ ਰਿਹਾ ਕਿਸੇ ਨੇ ਰੇਤ ਦੀ ਪ੍ਰਾਈਸ ਫਿਕਸ है ਹੈ ਟੂਥਪੇਸਟ ਵੇਚ ਸਕਦੀ ਹੈ ਬਿਨਾ ਪ੍ਰਾਈਸ ਫਿਕਸ ਕੀਤੇ ਦਾਰੂ ਵੀ ਕੀਆ ਕਦੇ ਬਿਨਾ ਪ੍ਰਾਈਸ ਫਿਕਸ ਕੀਤੇ ਫਿਰ ਰੇਤ ਕਿਉਂ ਵਿਕਦੀ ਹੈ ਸਪੈਸੀਫਿਕਲੀ ਇਸ ਕਰਕੇ ਵਿਕਦੀ ਹੈ ਵੀ ਸਪਲਾਈ ਰੋਕ ਦਿਓ ਤੇ 4.5 ਹਜ਼ਾਰ ਦੀ ਵਿੱਚੋਂ 6000 ਦੀ ਵਿੱਚੋਂ 10000 ਦੀ ਵਿੱਚੋਂ ਤੇ 12000 ਦੀ ਵਿੱਚੋਂ ਤੇ 20000 ਦੀ ਵਿੱਚੋਂ ਪਰ ਇੱਕ ਸੁਪਨੇ ਵਾਂਗ ਲੱਗਦਾ ਕਿ ਇੱਕ ਸੁਪਨਾ ਇਹ ਤਾਂ ਹਕੀਕਤ ਇਹ ਤੇ ਹਕੀਕਤ ਕਨਵਰਟ ਕਰਨ ਲਈ ਠੇਕੇਦਾਰੀ ਸਿਸਟਮ ਡਿਜ਼ਾਈਨ ਕਰੋ ਜਿਵੇਂ ਤੇਲੰਗਾਨਾ ਨੇ ਕੀਤਾ ਜਿਵੇਂ ਆਂਧਰਾ ਪ੍ਰਦੇਸ਼ ਨੇ ਕੀਤਾ ਜਿਵੇਂ ਬੰਗਾਲ ਨੇ ਕੀਤਾ ਅਜੇ ਕਿੰਨੇ ने ਨੇ ਹਰਿਆਣਾ ਨੇ ਕੀਤਾ ਸਾਰਿਆਂ ਨੇ ਕੀਤਾ ਸਮਝ ਲਓ ਮੇਰੀ ਗੱਲ ਜਿਹਨੇ ਚੋਰ ਚੋਰਮੋਰੀ ਕਰਨੀ ਆ ਉਹ ਠੇਕੇਦਾਰ ਲਾ ਕੇ ਅੱਗੇ ਤੇਦਾ ਕੁੱਕ ਲਗਾ ਕੇ ਤੇਦਾ ਕੁਸ਼ ਲਗਾ ਤੇ ਕਿਦਾ ਕੁਸ਼ ਲਗਾ ਤੇ ਪਿੱਛੇ ਕੌਣ ਖੜਾ ਹੈ ਤੁਹਾਨੂੰ ਪਤਾ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ इस करके ਜਦੋਂ ਤੁਸੀਂ रेट ਦੀ प्राइस फिक्स ਕਰੋਗੇ और मैं ਪਾਲਿਸੀ ਲੈ ਕੇ ਆਈ ਸੀ ਉਸੇ ਦਿਨ ਵੋਲਿਊਮ ਵੱਧ ਜਾਏਗਾ ਔਰ ਰੇਤਾ ਇੱਕ ਰੇਟ ਦੇ ਉੱਤੇ ਵਿਕ ਜਾਏਗਾ ਲੇਕਿਨ ਜਦ ਤੱਕ ਠੇਕੇਦਾਰੀ ਸਿਸਟਮ ਹੈ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਜਿਹਨੇ ਠੇਕਾ ਲੈ ਲਿਆ ਉਹ ਕਹੇਗਾ ਤੁਹਾਡੇ ਪਿਓ ਦਾ ਰਾਜ ਆ ਮੈਂ ਜਿਹੜੇ ਰੇਟ ਤੇ ਵੇਚਣੀ ਹੈ ਮੈਂ ਵੇਚਾਂਗਾ ਇਸੇ ਕਰਕੇ ਰੇਤਾ ਸਾਢੇ 3000 ਰੁਪਏ ਵਿਕਦਾ ਤੇ ਸਾਢੇ 4000 ਰੁਪਏ ਵਿਕਦਾ ਗੱਲ ਰੇਤੇ ਦੀ ਕਾਰਪੋਰੇਸ਼ਨ ਸਟਾਕਯਾਰਡ ਸਟਾਕਯਾਰਡ ਜੋ ਆਰਡਰਾਂਗ ਦਾ ਟਰੱਕ ਕੱਢੂਗਾ ਤੇ ਆਨਲਾਈਨ ਪੇਮੈਂਟ ਜਿਹੜੀ ਹੋਣੀ ਹੈ ਜਿੱਥੇ ਛੱਡ ਕੇ ਆਣੀ ਹੈ ਤੋਂ ਆਰਡਰਾਂਗ ਦਾ ਟਰੱਕ ਲੈ ਕੇ ਜਾਏਗਾ ਅਡਾ ਠੇਕੇਦਾਰ ਕਰੀਪ ਕਰੀਪ 60 ਤੋਂ 70 ਹਜ਼ਾਰ ਲੋਕਾਂ ਨੂੰ ਨੌਕਰੀ ਵਾਧੀ ਹੋ ਸਕਦੀ ਹੈ ਘਟ ਨਹੀਂ ਹੋ ਸਕਦੀ ਔਰ ਅਕਾਲੀ ਦਲ ਵੇਲੇ ਇੱਕ ਪਾਲਿਸੀ ਲਿਆਂਦੀ वेट ना ਕੀਤਾ ਹੋਇਆ ਰੇਟ ਨਾ ਹੋਇਆ ਤੇ ਡੇਟ ਨਾ ਹੋਈ ਅਸੀਂ ਉਹਨੂੰ ਇੰਪਾਉਂਡ ਕਰਾਂਗੇ ਮੈਂ ਕਹਿੰਨਾ ਸਰਕਾਰੀ ਟਰੱਕ ਦੇ ਜਿਹਦੇ ਰੰਗ ਤੋਂ तो ਟਰੱਕ ਦੇ ਵਿੱਚ ਰੇਤਾ ਫੜਿਆ ਗਿਆ ਤੇ 25000 ਦੇ ਰੇਤੇ ਪਿੱਛੇ ਉਹਨੂੰ 1 ਕਰੋੜ ਦਾ ਟਰੱਕ ਗੋਣਾ ਪਊ ਇੰਪਾਉਂਡ ਹੋਊ ਤੇ ਕਿਸੇ ਨੇ ਕੋ ਮੋੜਨੀ ਇਸ ਕਰਕੇ ਸਮਝ ਲਓ ਕਿ ਬੜੀ ਸਿੱਧੀ ਪਾਲਿਸੀ ਹੈ ਬੜੀ ਸਾਫ਼ ਪਾਲਿਸੀ ਹੈ ਅੱਜ ਤੇ ਕਾਲੀਦਾਲ ਵੇਲੇ 10000 ਤੋਂ तो उत्ते ਗਿਆ ਸੀਗਾ ਉਹ ਰੇਤਾ 1200 1300 1400 ਵਿਕੇਗਾ ਟਰਾਂਸਪੋਰਟ ट्रांसपोर्ट ਕੇ 1500 ਤੋਂ ਉੱਤੇ ਨਹੀਂ ਜਾਏਗਾ ਇਹ ਤੁਹਾਨੂੰ ਜੁਬਾਨ जबान ਜਿਸ ਦਿਨ ਪ੍ਰਾਈਸ ਫਿਕਸ ਹੋਈ ਉਸੇ ਦਿਨ ਰੇਤ ਦਾ ਸਾਰਾ ਇਹ ਮਾਫੀਆ ਮਰ ਜਾਣਾ ਆ ਸੀਐਮ ਸਾਹਿਬ ਦੇ ਨਜ਼ਦੀਕੀ ਜਿਹੜੀ ਈਡੀ ਦੀ ਰੇਡ ਹੋ ਗਈ ਜਦ ਤੱਕ ਉਹ ਤੱਤ नहीं ਨਹੀਂ ਹੁੰਦੇ ਸਮਝਦੇ ਹੋ ਮੇਰੀ ਗੱਲ मार ਮਾਰ ਮਾਰ ਕੇ ਹੀ ਤਾਂ ਬਾਹ ਮਰੋੜੀ ਐ ਸਾਡਾ ਪੁਰਾਣਾ ਚੀਫ ਮਿਨਿਸਟਰ ਵੀ ਚਾਹੂ ਚਾਹੂ ਕਰਦਾ ਸੀ ਉਹਦੇ ਵੀ ਤੇ ਰੇਡਾਂ ਹੀ ਪਈਆਂ ਸੀ ਉਹਦੇ ਸਾਨੇ ਨੂੰ ਲਾਉ ਦੇ ਉਹਦੇ तो ਦੇਤੇ ਦੋ ਦੇ ਧਮਕਾਨੇ ਦੇ ਠੀਕ ਹੈ لیکن میں ਤੁਹਾਨੂੰ ਇੱਕ پالیسی ਦੱਸੀ ਹੈ ਕਿ ਇਹ پالیسی ਪਾਈਪਲਾਈਨ ਚ ਹੈ ਪੰਜਾਬ ਮਾਡਲ ਇਹ ਪਾਲیسی ਲੈ ਕੇ ਆਏਗਾ ਆਮ ਬੰਦੇ ਨੂੰ ਗਰੀਬ ਬੰਦੇ ਨੂੰ ਮਕਾਨ ਬਣਾਉਣ ਦਾ ਮੌਕਾ ਮਿਲੇਗਾ ਜਿਹੜਾ ਬੰਦਾ 7000 ਨੂੰ ਰੇਤ ਲੈ ਰਿਹਾ 4000 ਨੂੰ ਰੇਤ ਲੈ ਰਿਹਾ ਕਿਦਾਂ ਮਕਾਨ ਪਾ ਸਕਦਾ ਤੇ ਜਿਹਨੂੰ 1200 ਨੂੰ ਮਿਲਣੀ ਹੈ ਉਹ ਪਾਏਗਾ ਔਰ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਇਹ ਚੋਰੀ ਕਿਸ ਇੰਤਹਾ ਦੀ ਹੈ ਇਹ ਸਾਡੇ ਲਿਖਿਆ ਹੋਇਆ ਕਿ ਕੋਈ ਸਰਕਾਰੀ ਸੜਕ कोई सरकारी बिल्डिंग, कोई सरकारी ਕੰਸਟਰਕਸ਼ਨ ਹੁੰਦੀ है, ਤੇ सरकारी ਖੱਡ तो रेता आएगा, और ਉਹਦੀ ਪਰਚੀ ਸਰਕਾਰੀ ਖੱਡ ਤੋਂ ਆਏਗੀ ਲੇਕਿਨ ਅਜੇ ਤੱਕ ਮੈਂ ਇੱਕ ਪਰਚੀ ਨਹੀਂ ਦੇਖੀ ਜੇ ਇੱਕ ਸਿਮਿੰਟ ਦਾ ਥੈਲਾ ਲਾਦਾ ਤਾਂ ਉਹਦੇ ਨਾਲ ਚਾਰ ਰੇਤੇ ਦੇ ਥੈਲੇ ਲਾਦੇ 1/4 ਤੇ ਸਿਮਿੰਟ ਦੇ ਥੈਲਿਆਂ ਦਾ ਰਿਕਾਰਡ ਹੈਗਾ ਘੜਾ ਲਓ ਜਿੱਥੇ ਜਿੱਤੇ ਸਰਕਾਰੀ ਬਿਲਡਿੰਗ ਬਣੀ ਹੈ ਜਿੱਥੇ ਜਿੱਥੇ सरकारी काम ਹੋਇਆ ਤੁਹਾਡੇ ਕੋਲ ਸਿਮਿੰਟ ਦੇ ਥੈਲਿਆਂ ਦਾ ਰੇਟ ਤੁਹਾਨੂੰ ਮਿਲ ਜੂਗਾ ਵੀ ਐਨੇ ਰੇਟ ਤੇ ਭਾਈ ਰੇਤਾ ਕਿਉਂ ਨਹੀਂ ਯਾਰਾ ਬਾਲੋ ਰੇਤਾ ਜੀ ਕਾਬਲਾ ਇਹਦਾ ਮਾਲਾ ਰੇਤੇ ਦੀ ਕੋਈ ਰਸੀਦ ਨਹੀਂ ਇਹ ਸੁਮੜੀਵੇਂ ਗੋਮੜੀ ਚੋਰ ਦੀ ਦਾੜੀ ਚ ਤਣਕਾ ਮਾਦਾ ਸ਼ੱਦਾ ਖੋਲਦਾ ਇਹਨਾਂ ਦੇ ਪੋਤੜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੇ ਆ। ਸ੍ਰੀ ਆਮ ਆਦਮੀ ਪਾਰਟੀ ਦੀ ਬਰਾਦ ਨੂੰ ਅੱਜ ਲਾੜਾ ਮਿਲ ਗਿਆ। ਤੁਸੀਂ ਕਹਿੰਦੇ ਤੁਤਰੂ ਤੁਤਰੂ ਕਰਦੇ ਫਿਰਦੇ। ਵੇਖੋ ਵੇਖੋ ਜੇ ਲਾੜਾ ਮਿਲ ਗਿਆ ਤੇ ਵਿਆਹ ਕਰਨਾ ਜਾਂ ਨਹੀਂ ਇਹ ਪੰਜਾਬ ਦੇ ਲੋਕ ਫੈਸਲਾ ਕਰਨਗੇ। ਹਜੇ ਬੜੀ ਦਿੱਲੀ ਦੂਰ ਹੈ। ਲੇਕਿਨ ਇਹ ਹੈ ਕਿ ਜੇ ਲਾੜਾ ਮਿਲਿਆ ਤੇ ਵਧਾਈ ਆ। ਠੀਕ ਹੈ। ਹੁਣ ਸਾਡੀ ਆਈ ਕਮਾਂਡ ਸਿਆਣੀ ਹੈ। ਉਹ ਜੋ ਕਰੇਗੀ ਪੰਜਾਬ ਦੇ ਹਿੱਤ ਚ ਕਰੇਗੀ ਔਰ ਮੈਂ ਭਰੋਸਾ ਰੱਖਦਾ ਪੰਜਾਬ ਦੇ ਲੋਕਾਂ ਤੇ ਕਿ ਉਹ ਪੰਜਾਬ ਨੂੰ ਵੋਟਾਂ ਪਾਉਣਗੇ ਪੰਜਾਬ ਦੇ ਮਾਡਲ ਨੂੰ ਵੋਟਾਂ ਪਾਉਣਗੇ ਕਿਸੇ ਅਜੰਡੇ ਨੂੰ ਵੋਟਾਂ ਪਾਉਣਗੇ ਕਿਸੇ ਰੋਡ ਮੈਪ ਨੂੰ ਵੋਟਾਂ ਪਾਉਣਗੇ ਸਿੱਧੂ ਰੋਡ ਮੈਪ ਨਾਲ ਖੜਾ ਹੈ ਸਿੱਧੂ ਪੰਜਾਬ ਦੇ ਲੋਕਾਂ ਦੀ ਤਾਕਤ ਪੰਜ ਬੰਦਿਆਂ ਦੇ ਪਾਵੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਤਬਦੀਲ ਕਰਨ ਦੇ ਫਾਰਮ ਦੇ है ਉੱਥੇ ਖੜਾ है ਜੇ ਏਜੰਡਾ है ਤੇ ਸਿੱਧੂ ਹੈ ਜੇ ਰੋਡ ਮੈਪ ਹੈ ਤੇ ਸਿੱਧੂ ਹੈ ਤੇ ਜੇ ਕੱਲੀ ਸੱਤਾ ਹਾਸਲ ਕਰਨੀਆਂ ਲਾਰੇ ਲੱਪੇ ਲਾ ਕੇ ਸਿੱਧੂ ਨਹੀਂ ਥੈਂਕ